ਸਾਡਿਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਖਬਰ ਤੇ ਮੈਂ ਹਾਂ सुरेंद्र ਸਿੰਘ ਅੱਜ पहुंचे ਪਹੁੰਚੇ ਹਾਂ ਪਟਿਆਲਾ ਦੇ ਬਿਜਲੀ ਬੋਰਡ ਦੇ ਵਿੱਚ ਜਿੱਥੇ ਧਰਨਾ ਪ੍ਰਦਰਸ਼ਨ ਜਾਰੀ ਹੈ ਨੌਜਵਾਨ ਪਾਣੀ ਦੀ ਟੈਂਕੀ ਉੱਪਰ ਵੀ ਸਵਾਰ ਨੇ ਸੋ ਤੁਸੀਂ ਤੋ ਤਸਵੀਰਾਂ ਦਿਖਾ ਸਕਦੇ ਆ ਤੁਹਾਨੂੰ ਜਿੱਥੇ ਅਣਮਿੱਥੇ ਸਮੇਂ ਦੇ ਲਈ ਨੌਜਵਾਨ ਜਿੱਥੇ भी ਦੇਖ ਲੋ ਧਰਨੇ ਪ੍ਰਦਰਸ਼ਨ ਪਟਿਆਲਾ ਪੂਰੇ ਪੰਜਾਬ ਦੇ ਵਿੱਚ ਧਰਨੇ ਪ੍ਰਦਰਸ਼ਨ ਜਾਰੀ ਹੈ ਭੁੱਖ ਹੜਤਾਲ ਜਾਰੀ ਹੈ ਸੋ ਤੁਹਾਨੂੰ ਤਸਵੀਰਾਂ ਦਿਖਾ ਸਕਦੇ ਹਾਂ ਸੋ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਸੋ ਸੋ ਇਹ ਤਸਵੀਰਾਂ ਬਾਈਆਂ ਦੀਆਂ ਮੰਗਾ ਵੀ ਆਪਾਂ ਦਿਖਾਣੀਆਂ ਨੇ ਸੋ ਵੀਰ ਨੂੰ ਕਵਾਂਗਾ ਇੱਧਰ ਆ ਕੇ ਵੀਡੀਓ ਕਾਲ ਦੇ ਵਿੱਚ ਇਹਨਾਂ ਦੀ ਆਪਾਂ ਆਵਾਜ਼ ਰਿਕਾਰਡ ਕਰਨੀ ਹੈ ਵੀਰੇ ਆਪਾਂ ਆ ਕੇ ਇਹਨਾਂ ਦੀ ਆਵਾਜ਼ ਵੀ ਰਿਕਾਰਡ ਕਰਾ ਦਿੱਤੀ ਜਾਵੇ ਸੋ ਸੋ ਪਾਜੀ ਹਾਂਜੀ ਵੀਰ ਜੀ ਕੀ ਨਾਮ ਆਜੀ ਤੁਹਾਡਾ ਤੁਸੀਂ ਟੈਂਕੀ ਤੇ ਪ੍ਰਦਰਸ਼ਨ ਕਰ ਹਾਂਜੀ ਜੀ ਆਪਣਾ ਇਹ ਪੇਪਰ ਨੂੰ ਨਾਈਟਰ ਹੈ ਜੀ 1690 ਬੋਸਟਰ ਦੇ ਦੀ ਮੈਨੇਜਮੈਂਟ ਨੇ ਸਰਾਸਰ ਸਾਡੇ ਨਾਲ ਧੱਕਾ ਕਰ ਰਹੀ ਆ ਜੀ ਜੋ ਕਿ ਅੱਜ ਤੱਕ ਦੇ ਕਰੀਬ ਤੇ ਰੱਖਿਆ ਗਿਆਗਾ ਜੀ ਤੇ ਕੋਈ ਪੇਪਰ ਨਹੀਂ ਲਿਆਤਾ ਸਾਡੇ ਤੇ ਇੱਕ ਜੋ ਕਿ ਸਾਡੇ ਨਾਲ ਸਰਾਸਰ ਧੋਖਾ ਕਰ ਰਹੇ ਨੇ ਇਹ ਜੇ ਅਸੀਂ ਇਹ ਪੇਪਰ ਦੇਣ ਦੇ ਹੱਕ ਦੇ ਆ ਅਸੀਂ ਚਾਹੁੰਦੇ ਹਾਂ ਵੀ ਸਾਡਾ ਪੰਜਾਬ ਸਰਕਾਰ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੰਦੀ ਤਾਂ ਅਸੀਂ ਇਸ ਤੋਂ ਵੀ ਇੱਕ ਹੰਗਾਰਸ਼ ਕਰਨ ਲਈ ਤਿਆਰ ਵਰ ਤਿਆਰ ਹਾਂ ਸੋ ਜੀ ਤੁਹਾਡਾ ਤਿੱਖਾ ਕਿਸ ਤਰ੍ਹਾਂ ਦਾ ਤੁਹਾਡਾ ਰਹੇਗਾ ਜੋ ਤੁਸੀਂ ਟੈਂਕੀ ਦੇ ਉੱਪਰ ਕਿੰਨੇ ਤੁਹਾਡੀ ਪੰਜਾਬ ਸਰਕਾਰ ਨਹੀਂ ਮੰਗ ਮੰਨਦੀ ਤਾਂ ਤੁਹਾਡੀਆਂ ਇਹ ਮੰਗਾਂ ਤੁਹਾਡਾ ਕਿੱਥੋਂ ਤੱਕ ਇਹ ਰਹੇਗਾ ਤਾਂ ਸਾਡਾ ਤੁਸੀਂ ਕਿਸ ਤਰ੍ਹਾਂ ਦਾ ਤੁਸੀਂ ਅੱਗੇ ਦਰਨਾ ਪ੍ਰਦਰਸ਼ਨ ਚਾਰਜ ਰੱਖੋਗੇ ਜੀ ਸਰ ਅਸੀਂ ਆਪਣੀ ਜਾਨ ਦੇ ਸਕਦੇ ਹਾਂ ਪੈਟਰੋਲ ਪਾ ਕੇ ਤੇ ਸ਼ਲਾਂਗ ਲਗਾ ਕੇ ਇਹ ਵਾਹ ਲਾ ਸ੍ਰੀ ਭਗਵਾਨ ਮਾਨ ਸਾਹਿਬ ਦੀ ਸਰਕਾਰ ਜਿਹੀ ਉਹਨਾਂ ਤੋਂ ਤੰਗ ਨੇ ਸੋ ਲੱਗਦਾ ਤੁਹਾਨੂੰ ਵੀ ਇਹ ਜੀ ਇਸ ਨੂੰ ਰੂਰ ਤੋਂ ਉਹਨਾਂ 'ਚ ਆਪਾਂ ਉਹਨਾਂ ਨੂੰ ਥੋੜਾ ਜਿਹਾ ਰੰਗ ਦਿਖਾ ਦਿੱਤਾ ਲਾ ਤੇ 2024 'ਚ ਵੀ ਮੇਰਾ ਚੋਣਾ ਆ ਰਹੀਆਂ ਟਾਈਮ ਨਹੀਂ ਲੰਦੀ ਬਿਲਕੁਲ ਬਿਲਕੁਲ ਆਪਣੇ ਦੇਖੋ ਤੇ ਜੇ ਅੱਜ ਇਹਨਾਂ ਨੂੰ ਆਪਾਂ ਚੰਗੇ ਭਵਿਕ ਦੀ ਉਮੀਦ ਦੇ ਲਈ ਇਹਨਾਂ ਨੂੰ ਬਣਾਇਆ ਸੀਗਾ ਨਾ ਰੋਪੂਮੇ ਖਪਾ ਨੂੰ ਉਦੋਂ ਵੀ ਗੰਦਲਾ ਚਲੋ ਅਜੇ ਪਹਿਲਾਂ ਸਰਕਾਰਾਂ ਸੀ ਉਹ ਕੁਝ ਕੁਸ਼ ਦਾ ਸੀ ਨਾ ਜੀ ਇਹਨਾਂ ਨੂੰ ਤੇ ਐਮਐਨਆ ਨੂੰ ਇੰਨੀ ਕੁ ਵੀ ਜਿਸ ਤਰ੍ਹਾਂ ਤੁਸੀਂ ਇਹ ਟੈਂਕੀ ਦੇ ਸੋ ਤੁਹਾਨੂੰ ਮਤਲਬ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਜਾਂ ਨਹੀਂ ਕਰਵਾਇਆ ਜਾ ਰਿਹਾ ਨਹੀਂ ਸਾਰੇ ਜੇ 12 ਵਜੇ ਚੜੇ ਹੋਏ ਆ ਰਾਤੀ ਦੇ ਕਰੀਬ ਸਾਨੂੰ ਤੱਕ ਅਸੀਂ ਸੱਟਾਂ ਲੱਗੇ ਹੋਏ ਨੇ ਮੁੰਡੇ ਸਾਡੇ ਟੈਂਕੀ ਦੇ ਚੜਨ ਲੱਗੇ نیچے ਡਿੱਗ ਗਏ ਦੁਬਾਰਾ ਫੇਰ ਚੜੇ ਜੀ ਬੰਦਿਆਂ ਦੇ ਹੌਸਲੇ ਗਰੰਦ ਨੇ ਸਾਨੂੰ ਇਹਨਾਂ ਵੱਲੋਂ ਕੋਈ ਫਰਕ ਨਹੀਂ ਪੈਂਦਾ ਪ੍ਰਸ਼ਾਸਨ ਸਾਨੂੰ ਬਹੁਤ ਧਮਕੀਆਂ ਦੇ ਰਿਹਾ ਥੋੜੇ ਜਿਸੀਂ ਆਹ ਕਰ ਦਾਂਗੇ ਸਰ ਤੇ ਬਾਅਦ ਕਰ ਦਾਂਗੇ ਜੀ ਜਦੋਂ ਤੁਹਾਨੂੰ ਜੋਰ ਲੱਗਦਾ ਉਹ ਲਾ ਲਓ ਜਿਹੜਾ ਪਰਚਾ ਪਾਉਣਾ ਸਾਡੇ ਤੇ ਪਰਚਾ ਪਾ ਦੂ ਪਰ ਅਸੀਂ ਪੇਪਰ ਕੈਨਸਲ ਕਰਵਾਏ ਬਣਾ ਨੀਚੇ ਨਹੀਂ ਉਤਰਨੇ ਜੀ ਹਾਂਜੀ ਸੋ ਵੀਰ ਜੀ ਆਪਣਾ ਹੋਰ ਵੀਰਾਂ ਦਾ ਵੀ ਤੁਸੀਂ ਗੱਲ ਕਰਵਾਉਂਗੇ ਜੀ ਸਰ ਸਾਡੀ ਕੋਈ ਵੀ ਉਹ ਮੈਂ ਸੰਗਰੂਰ ਤੋਂ ਆਈ। ਅੱਛਾ ਸੰਗਰੂਰ ਤੋਂ। ਸੋ ਬਾਈ ਜੀ ਜਿਵੇਂ ਤੁਹਾਡੇ ਨਾਲ ਦੇ ਸਾਥੀ ਨੇ ਦੱਸਿਆ ਵੀ ਜੋ ਸਾਡੀਆਂ ਮੰਗਾਂ ਜੇ ਨਹੀਂ ਪੂਰੀਆਂ ਹੋਣਗੀਆਂ ਤਿੱਖਾ ਸੰਘਰਸ਼ ਕਰੋਂਗੇ ਤੁਹਾਡਾ ਕੀ ਕਹਿਣਾ ਜੀ? ਹਾਂ ਜੀ ਤਿੱਖਾ ਸੰਘਰਸ਼ ਕਰਾਂਗੇ ਸਾਡੀਆਂ ਮੰਗਾਂ ਜਾਇਜ਼ ਨੇ ਬਿਲਕੁਲ ਕੋਈ ਨਜਾਇਜ਼ ਮੰਗ ਨਹੀਂ ਹੈਗੀ। ਜਦੋਂ ਤੋਂ ਬਿਜਲੀ ਬੋਰਡ ਬਣਿਆਗਾ ਉਦੋਂ ਤੋਂ ਸਟੈਂਡ ਦੇ ਆਧਾਰ ਤੇ ਭਰਤੀ ਹੁੰਦੀ ਆ ਜੀ ਆ ਫਰੈਂਡਸ਼ਿਪ। ਜੀ ਜੀ ਜੀ। ਹੁਣ ਅਸੀਂ ਪ੍ਰਿੰਟ ਕਰਾਂਗੇ ਜੀ। ਕੋਸਟ ਤੋਂ ਬਾਅਦ ਇਹਨਾਂ ਨੂੰ ਜਾਵਰੀ ਪੇਪਰ ਰੱਖਿਆ ਜਾ ਰਿਹਾ। ਜੀ ਜੀ ਜੀ। ਤੇ ਅਸੀਂ ਤਾਂ ਵੀ ਜੇ ਵੀ ਅਸੀਂ ਘਾਟਾਂ ਜੇ ਕੈਂਡੀਡੇਟ ਵੱਧ ਹੋਈਏ ਜੀ ਤਾਂ ਵੀ ਇਹਨੂੰ ਪੂਪਰ ਲੈਣ ਦਾ ਮਕਸਦ ਹੋ ਸਕਦਾ ਵੀ ਚਲ ਕੈਂਡੀਡੇਟ ਨੇ ਚੁਣ ਕੇ ਰੱਖਣੇ ਹੋਣ ਵੀ ਪੋਸਟਾਂ 1690 ਨਹੀਂ ਨੇ ਕੈਂਡੀਡੇਟ ਅਸੀਂ ਸਾਰਾ 12-1300 ਹੁੰਦੇ ਆ ਜੀ ਵੀ ਸਾਡੇ ਤੋਂ ਪੇਪਰ ਪੇਪਰ ਲੈਣ ਦੀ ਕੋਈ ਹੈ ਨਹੀਂ ਹੈਗੀ ਪੇਪਰ ਕਿਉਂ ਲੈ ਰਹੇ ਨੇ ਸਿਰਫ ਰਿਸ਼ਬਤ ਹੋਰੀ ਚੱਲੂਗੀ ਪੇਪਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਤਨਾ ਕਿਤੇ ਪੰਜਾਬ ਸਰਕਾਰ ਜੋ ਭਗਵੰਤ ਮਾਨ ਸਰਕਾਰ ਕਿਤੇ ਆਪਣਾ ਨਰਮੀ ਦਾ ਮਾਹੌਲ ਕਿਤੇ ਤੁਹਾਨੂੰ ਨਰਮ ਦਿਨ ਕਿਤੇ ਮਤਲਬ ਕਰੇਗੀ ਤੁਹਾਨੂੰ ਲੱਗਦਾ ਭਗਵੰਤ ਮਾਨ ਸਾਹਿਬ ਤੋਂ ਅਸੀਂ ਉਮੀਦ ਰੱਖਦੇ ਆਂ ਜੀ ਪੂਰੀ ਪਰ ਉਹਨਾਂ ਨਾਲ ਸਾਡੀ ਮਿਲਣੀ ਹੀ ਨਹੀਂ ਥੋੜੀ ਸਾਨੂੰ ਪਤਾ ਨਹੀਂ ਉਹਨਾਂ ਤੱਕ ਸਾਡੀ ਗੱਲ ਪਹੁੰਚੀ ਹੋਈ ਆ ਜਾਂ ਨਹੀਂ ਪਹੁੰਚੀ ਹੋਈ ਹੈਗੀ ਹਾਂਜੀ ਤੋਂ ਉਹਨਾਂ ਕੋਈ ਅਧਿਕਾਰੀ ਮਿਲਣ ਆਏ ਨੇ ਹੁਣ ਤੱਕ ਸਾਨੂੰ ਤਾਂ ਆ ਕੇ ਪੁਰੀ ਤਾਂ ਨਹੀਂ ਹਮ ਨੂੰ ਕੋਈ ਮਿਲਣਾ ਆਇਆ ਬਾਕੀ ਐਮ ਆਗੇ ਐਮ ਐਲ ਏ ਸਾਹਿਬ ਕੌਣ ਆਏ ਸੀਗੇ ਜੀ ਕੌਣ ਆਏ ਸੀਗੇ ਇੱਥੇ ਆਏ ਸੀ ਉਹ ਸੀ ਸੋ ਜੋ ਪਟਿਆਲਾ ਦੇ ਸ਼ਹਿਰੀ ਬਲਾਕ ਦੇ ਆਪਣਾ ਕੋਲੀ ਸਾਹਿਬ ਨਹੀਂ ਆਏ ਜੀ ਨਹੀਂ ਹੋਰ ਕੋਈ ਨਹੀਂ ਆਏਗਾ ਜੀ ਜੀ ਜੀ ਜੀ ਚਲੋ ਠੀਕ ਆ ਵੀਰ ਜੀ ਤੁਹਾਡੀ ਹੋਰ ਵੀ ਜੇ ਗੱਲਬਾਤ ਜੇ ਸਾਨੂੰ ਲੱਗਿਆ ਤਾਂ ਗੱਲਬਾਤ ਤੁਹਾਡੀ ਹੋਰ ਵੀ ਕਰਾਵਾਂਗੇ ਸੋ ਸਾਡੇ ਨਾਲ ਹੋਰ ਵੀਰ ਮੌਜੂਦ ਨੇ ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰੇ ਨਾਮ ਕੁਲਵਿੰਦਰ ਸਿੰਘ ਜੀ ਹਾਂਜੀ ਸੋ ਭਾਜੀ ਕੀ ਤੁਹਾਡੀਆਂ ਮੰਗਾਂ ਜੇ ਜਾਇਜ਼ ਨਹੀਂ ਮੰਨੀਆਂ ਜਾਣਗੀਆਂ ਕਿਸ ਤਰ੍ਹਾਂ ਦਾ ਸਰ ਦੇਖੋ ਪਹਿਲੀ ਗੱਲ ਤਾਂ ਸਾਡੀ ਜਾਇਜ਼ ਮੰਗ ਹੈ ਜੀ ਜਦੋਂ ਅੱਜ ਤੱਕ ਬਿਜਲੀ ਬੋਰਡ ਚ ਪੋਸਟਾਂ ਆਉਣੀਆਂ ਸ਼ੁਰੂ ਹੋਈਆਂ ਨੇ 2011 ਤੋਂ ਲੈ ਕੇ ਹੁਣ ਤੱਕ ਦੀਆਂ 8800 ਭਰਤੀ ਹੋ ਚੁੱਕੀ ਉਹਦੇ ਵਿੱਚ ਅਪਰੈਂਟਸ਼ਿਪ ਦੀ ਮੈਰਿਟ ਦੇ ਆਧਾਰ 'ਤੇ ਭਰਤੀ ਹੁੰਦੀ ਰਹੀ ਆ ਜੇ ਹੁਣ ਇਹਨਾਂ ਨੇ ਇਸ ਵਾਰ ਪੇਪਰ ਰੱਖਤਾ ਜੀ ਜੋ ਕਿ ਸਰਾਸਰ ਗਲਤ ਆ ਧੱਕਾ ਕਰ ਰਹੇ ਨੇ ਸਾਡੇ ਨਾਲ ਅਸੀਂ ਕੈਂਡੀਡੇਟ ਘਟਾ ਜੀ 1200 ਤਕਰੀਬਨ ਕੈਂਡੀਡੇਟ ਆ 1690 ਪੋਸਟਾਂ ਨੇ ਅਸੀਂ ਕਹਿੰਦੇ ਆ ਵੀ ਜੇ ਤਾਂ ਦੇਖੋ ਕੰਪੀਟੀਸ਼ਨ ਵੱਧ ਹੋਵੇ ਤਾਂ ਆਪਾਂ ਮੰਨ ਸਕਦੇ ਆ ਵੀ ਇਹਨਾਂ ਨੇ ਕੰਪੀਟੀਸ਼ਨ ਕਰਕੇ ਪੇਪਰ ਰੱਖਤਾ ਜੀ ਇਹ ਪੇਪਰ ਰੱਖਣ ਦੀ ਕੋਈ ਤੁੱਕ ਨਹੀਂ ਬਣਦੀ ਜੀ ਸਾਰਾ ਸਾਰ ਧੱਕਾ ਅਪਰੈਂਟਸ਼ਿਪ ਦੀ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਜਾਵੇ ਜੇ ਸਾਡੀ ਮੰਗ ਨਹੀਂ ਮੰਨਦੇ ਜਾਇਜ਼ ਮੰਗ ਤਾਂ ਅਸੀਂ ਜੋ ਸਾਡੇ ਤਿੱਖਾ ਸੰਘਰਸ਼ ਹੋਊਗਾ ਅਸੀਂ ਕਰਨ ਲਈ ਤਿਆਰ ਆ ਜੀ ਸਰਨਾਮ ਜੀ ਹਾਂ ਜੀ ਸਰਨਾਮ ਸਿੰਘ ਜੀ ਜੀ ਸਾਡੇ ਤੇ ਭਰਤੀ ਕਰਦੇ ਸੀਗੇ ਜੀ ਐਦਕੀ ਇਹਨਾਂ ਨੇ ਵਿੱਚ ਜਬਰੀ ਪੇਪਰ ਰੱਖਤਾ ਇਹ ਜਬਰੀ ਪੇਪਰ ਨੂੰ ਰੱਦ ਕਰਨ ਲੱਗਦਾ ਸਰਕਾਰਾਂ ਪਹਿਲਾਂ ਵੀ ਆਈਆਂ ਜੋ 75 ਤੋਂ ਜਿਵੇਂ ਆਪਣਾ ਆਮ ਇਨਸਾਨ ਨਾਲ ਪਤੀਰਾ ਕਰਦੀਆਂ ਸੀ ਉਸ ਤਰ੍ਹਾਂ ਪੰਜਾਬ ਸਰਕਾਰ ਕਰ ਰਹੀ ਆ ਭਗਵਾਨ ਸਤਿਮਾਨ ਸਰਕਾਰਾਂ ਬਿਲਕੁਲ ਜੀ ਸਾਨੂੰ ਤਾਂ ਹੁਣ ਇਦਾਂ ਹੀ ਲੱਗ ਰਿਹਾ ਜਿਵੇਂ ਪਹਿਲਾਂ ਆਂਦੀਆਂ ਸਰਕਾਰਾਂ ਸਾਡੇ ਨਾਲ ਜ਼ਬਰੀ ਕਰਦੀਆਂ ਸੀ ਉਸ ਤਰ੍ਹਾਂ ਹੀ ਹੁਣ ਵੀ ਇਹ ਜ਼ਬਰੀ ਕਰ ਉਹ ਤੋਂ ਵੱਧ ਕੇ ਕਿਉਂਕਿ ਜਿਹੜੇ ਵੀ ਅਸੀਂ ਨੁਮਾਇੰਦੇ ਨੂੰ ਮਿਲ ਜਾਨੇ ਐ ਐਮ ਐਲ اے ਨੂੰ ਜਾਂ ਬਿਜਲੀ ਮੰਤਰੀ ਨੂੰ ਮਿਲਣ ਗਏ ਆ ਉਹਨਾਂ ਨੇ ਸਾਨੂੰ ਕੋਰਾ ਜਵਾਬ ਹੀ ਉਹਨਾਂ ਈਡੀਓ ਸਾਹਿਬ ਨੇ ਲਾਸਟ ਮੀਟਿੰਗ ਤੇ ਸਾਨੂੰ ਤਾਂ ਇਹ ਜੇ ਸੀਐਮ ਸਾਹਿਬ ਨਹੀਂ ਹੱਲ ਕਰਨਾ ਫਿਰ ਜਿਹੜੇ ਕੈਬਨਿਟ ਮੰਤਰੀ ਲਾਏ ਨੇ ਜਾਂ ਅਸੀਂ ਨੇ ਫਿਰ ਉਹਨਾਂ ਦਾ ਕੀ ਫਾਇਦਾ ਜੀ ਜਦੋਂ ਮੈਕਮਾ ਉਹਨਾਂ ਦੇ ਕੋਲ ਆ ਉਹ ਮੈਕਮੇ ਦਾ ਡਿਸੀਜਨ ਨਹੀਂ ਮੌਕੇ ਤੇ ਲੈ ਸਕਦੇ ਤਾਂ ਹੋਰ ਕੀ ਕਰਨਗੇ ਜੀ ਉਹ ਕਿਤੇ ਨਾ ਕਿਤੇ ਪਰੇਸ਼ਾਨ ਤੰਗ ਪਰੇਸ਼ਾਨ ਜੋ ਮੁਲਾਜ਼ਮ ਨੇ ਸੋ ਵੀਰ ਜੁਨੀਅਰ ਵੱਲੋਂ ਧਰਨੇ ਤੁਸੀਂ टैंकी ਦੇ उपर ਚੜੇ ਹੋਏ ਵੀ ਵੀਰ ਦੇਖੇ ਨੇ ਸੋ ਗੱਲਬਾਤ ਤੁਹਾਡੀ ਧਰਨੇ ਦੇ ਵਿੱਚ ਵੀ ਕਰਾਵਾਂਗੇ ਸੋ ਇੱਧਰ ਪੰਜਾਬ ਰਾਜ ਬੀਲੀਵਰਡ ਪਟਿਆਲਾ ਦੀਆਂ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀਗੇ ਇਹ ਕਿਤੇ ਨਾ ਕਿਤੇ ਜਦੋਂ ਆਪਾਂ ਵੋਟਾਂ ਲਈਆਂ ਨੇ ਜਾਂ ਇਲੈਕਸ਼ਨ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਗ੍ਰੀਨ ਪੈਨ ਚੱਲੇਗਾ ਕਿਸੇ ਨੂੰ ਧਰਨਾ ਨਹੀਂ ਲਗਾਉਣਾ ਪਏਗਾ ਕਿਸੇ ਨੂੰ ਧਰਨਾ ਪ੍ਰਦਰਸ਼ਨ ਨਹੀਂ ਕਰਨਾ ਪਏਗਾ ਸੋ ਪੰਜਾਬ ਸਰਕਾਰ ਦੇ ਉੱਪਰ ਹਾਂਜੀ ਇਹ ਕਿਤਨਾ ਕਿਤੇ ਪੰਜਾਬ ਸਰਕਾਰ ਵੱਲੋਂ ਕਿ ਇੱਕ ਮੰਗਾ ਮਨਾਉਣ ਵਾਸਤੇ ਆਪਣੀਆਂ ਜੋ ਝੂਠੇ ਵਾਦੇ ਝੂਠੇ ਵਾਦੇ सो ਹੋ ਰਹੇ ਨੇ ਸੋ ਵੀਰਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੁਹਾਡੀ ਸੋ ਅੰਦਰ ਦੀਆਂ ਤਸਵੀਰਾਂ ਬਾਜੀ ਕੋਰ ਨੇ ਵੀਰ ਜੀ ਕਰਾਵਾਂਗਾ ਹਾਂਜੀ ਵੀਰ ਜੀ ਕੀ ਨਾਮ ਹੈ ਸ਼ੁਭਨਾਮਾ ਜੀ ਦਾ ਗੁਰਦੀਪ ਸਿੰਘ ਹੈ ਜੀ ਗੁਰਦੀਪ ਸਿੰਘ ਜੀ ਅਸੀਂ ਉੱਧਰ ਵੀ ਗੱਲਬਾਤ ਕਰਕੇ ਆਏ ਆ ਟੈਂਕੀ ਦੇ ਉੱਪਰ ਜੋ ਆਪਣੇ 6 ਵੀਰ ਚੜੇ ਉਹਨੇ ਕੀ ਅੱਜ ਤੁਸੀਂ ਤਰੀਕ ਨੋਟ ਕਰ ਲਓ ਕਿੰਨੀ ਹੋ ਗਈ ਪ੍ਰਸ਼ਾਸਨ ਦੇ ਜਿਹੜੀ ਕੰਨ ਤੇ ਜੂਨੀ ਸਰਕੀ ਅਖੀਰ ਨੂੰ ਮਜਬੂਰ ਹੋ ਕੇ ਮੁੰਡੇ ਟੈਂਕੀ ਤੇ ਚੜੇ ਨੇ ਜੀ ਜੇ ਇਹਨਾਂ ਸਾਡਾ ਕੋਈ ਹੱਲ ਹੋਇਆ ਹੁੰਦਾ ਤਾਂ ਟੈਂਕੀਆਂ ਤੇ ਕਿਉਂ ਚੜਦੇ ਸਵਾਲ ਇਹ ਪੈਦਾ ਹੁੰਦਾ ਕਿਉਂ ਮੋੜ ਦਿੱਤਾ ਜਾਂਦਾ ਹੱਲ ਕਿਉਂ ਨਹੀਂ ਕਰਦੇ ਸਾਡਾ ਤਾਂ ਦਿਲ ਨਹੀਂ ਕਰਦਾ ਇੱਥੇ ਬੈਠਣ ਨੂੰ ਜੀ ਜੀ ਹਾਂ ਜੀ ਸੋ ਤੁਹਾਨੂੰ ਲੱਗਦਾ ਨਹੀਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਜਿਸ ਤਰ੍ਹਾਂ ਸੰਗਰੂਰ ਦੇ ਉੱਪਰ ਈਟੀਟੀ ਮੈਡੀਕਲ ਵੱਲੋਂ ਸਾਰੇ ਜਿੰਨੇ ਵੀ ਆਪਣੇ ਪੰਜਾਬ ਦੇ ਮੁਲਾਜ਼ਮ ਵਰਗਾ ਸਾਰਾ ਟੈਂਕੀਆਂ ਦੇ ਉੱਪਰ ਜਿਹੜਾ ਹੋਇਆ ਬੇਰੋਜ਼ਗਾਰ ਤੇ ਕਿਤੇ ਮੰਗਾ ਮੰਨਣ ਨੂੰ ਤਿਆਰ ਨਹੀਂ ਪੰਜਾਬ ਸਰਕਾਰ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਮੈਂ ਗੱਲ ਕਰਨੀ ਚਾਹੁੰਨਾ ਹੋਂਦ ਵਿੱਚ ਆਈ ਨੌਜਵਾਨਾਂ ਤੋਂ ਨੌਜਵਾਨਾਂ ਨੂੰ ਕੀ ਕਿਹਾ ਗਿਆ ਤੁਹਾਨੂੰ ਰੋਜ਼ਗਾਰ ਦੇਵਾਂਗੇ ਨੌਜਵਾਨ ਰੋਜ਼ਗਾਰ ਕੌਣ ਮੰਗ ਰਹੇ ਨੇ ਦੂਸਰਾ ਸਵਾਲ ਨੌਜਵਾਨ ਰੋਜ਼ਗਾਰ ਉਹ ਮੰਗ बिना ਯੋਗਤਾ तो ਨੌਜਵਾਨਾਂ ਨੂੰ ਕਿੱਥੋਂ ਨੌਕਰੀਆਂ ਦੇ ਦਵਾਂਗੇ ਇਹ ਸਰਕਾਰ ਦੀ ਗੱਲ ਹੈ ਜੀ ਇਹ ਸਰਕਾਰ ਇੱਥੇ ਬਿਲਕੁਲ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਜੀ ਉਹਨਾਂ ਨੂੰ ਕੋਈ ਸਮਝ ਨਹੀਂ ਆ ਸਿਰਫ ਫਰੀਦ ਦੀਆਂ ਸਹੂਲਤਾਂ ਦੇ ਉੱਪਰ ਹੀ ਫੋਕਸ ਕਰ ਰਹੇ ਨੇ ਜੋ ਨੌਜਵਾਨਾਂ ਨੂੰ ਹਾਂਜੀ ਜੋ ਵਾਦੇ ਕੀਤੇ ਸੀ ਸਰਕਾਰ ਨੇ ਵਾਦਿਆਂ ਤੋਂ ਮੁੱਕਰਦੀ ਜਾ ਰਹੀ ਹੈ ਸਰਕਾਰ ਕੀ ਲੱਗਦਾ ਦੇਖੋ ਜੀ ਵਾਦਿਆਂ ਤੋਂ ਅਸੀਂ ਜਦੋਂ ਬਿਲਕੁਲ ਤੁਹਾਡਾ ਸਵਾਲ ਜਾਇਜ਼ ਹੈ ਜੀ ਇਹ ਸਰਕਾਰ ਫੇਲ ਹੋ ਚੁੱਕੀ ਹੈ ਜੀ ਜੇ ਤੁਹਾਡੀਆਂ ਮੰਗਾਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨਹੀਂ ਮੰਨਦੀ ਤਾਂ ਤੁਹਾਡਾ ਸੰਘਰਸ਼ ਕਿੱਥੇ ਤੱਕ ਜਾ ਸਕਦਾ ਤਿੱਖਾ ਸੰਘਰਸ਼ ਹੈ ਜੀ ਤਿੱਖਾ ਸੰਘਰਸ਼ ਚੱਲ ਰਿਹਾ ਅਸੀਂ ਆਪਣੀਆਂ ਮੰਗਾਂ ਮੰਗਵਾਉਣ ਦੇ ਲਈ ਦੇਖੋ ਇੱਥੇ ਬੈਠੇ ਆਂ ਸ਼ਾਂਤਮਈ ਜਾਂ ਕੋਈ ਸਾਥੀ ਸਾਡੇ ਜਾ ਫਿਰ ਉਹ ਪਰੇਸ਼ਾਨ ਹੋਗੇ ਮਾਨਸਿਕ ਤੌਰ ਤੇ ਡੀਮੋਟੀਵੇਟ ਹੋਗੇ ਉਹ ਟੈਂਕੀਆਂ ਤੇ ਜਾ ਚੜੇ ਇਸ ਤੋਂ ਤਿੱਖਾ ਵੀ ਹਜੇ ਸਰਕਾਰ ਨੂੰ ਨਹੀਂ ਪਤਾ ਲੱਗ ਰਿਹਾ ਤੇ ਇਸ ਤੋਂ ਤਿੱਖਾ ਕੀ ਆ ਜੇ ਉਹ ਤਾਂ ਫਿਰ ਮਰਨ ਭਰਤੀ ਹੈ ਜੀ ਜੋ ਬਾਜ ਜਾਣਗੇ ਉਹ ਲੱਗ ਜਾਣਗੇ ਜਾਂ ਫਿਰ ਉਹ ਘਰਾਂ ਨੂੰ ਚਲੇ ਜਾਣਗੇ ਜਾਂ ਫਿਰ ਕੁਝ ਵੀ ਹੋ ਤਾਂ ਇਸ ਤੋਂ ਉੱਪਰ ਤਾਂ ਮੈਨੂੰ ਲੱਗਦਾ ਨਹੀਂ ਕੁਝ ਹੋ ਸਕਦਾ ਜੀ ਸੋ ਇਹ ਸਾਨੂੰ ਸਾਡੇ ਨਾਲ ਵੀਰ ਜੋ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਸੋ ਟੈਂਕੀਆਂ ਤੇ ਚੜੇ ਵੀਰ ਸੋ ਕਿਤਨਾ ਕਿਤੇ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹਰ ਪੰਜਾਬ ਦਾ ਹਰ ਇੱਕ ਵਰਗ ਇਸ ਆਮ ਆਦਮੀ ਪਾਰਟੀ ਤੁਹਾਡੀ ਸਰਕਾਰ ਤੋਂ ਨਾਰਾਜ਼ ਆ ਕਿਤੇ ਸੋ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਪੀਰਾਂ ਦੀਆਂ ਇਹਨਾਂ ਦੇ ਚਿਹਰਿਆਂ ਤੇ ਦੇਖੋ ਰੌਣਕ ਕਿਤੇ ਨਹੀਂ ਦਿਖ ਰਹੀ ਸੋ ਇਹਨਾਂ ਦੇ ਚਿਹਰੇ ਵੀ ਮਰ ਜਾਏ ਪਏ ਨੇ ਸੋ ਪੰਜਾਬ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਆ ਅਪੀਲ ਆ ਹਰਾ ਪੈਨ ਚਲਾਇਆ ਜਾਵੇਗਾ ਪੰਜਾਬ ਸਰਕਾਰ ਚ ਕਿਤੇ ਧਰਨੇ ਪ੍ਰਦਰਸ਼ਨ ਨਹੀਂ ਹੋਣਗੇ ਧਰਨੇ ਪ੍ਰੋਜੈਕਸ਼ਨ ਨਹੀਂ ਲੱਗਣਗੇ ਸੋ ਕਿਤੇ ਨਾ ਕਿਤੇ ਪੰਜਾਬ ਸਰਕਾਰ ਦੇ ਉੱਪਰ ਸਵਾਲੀਆ ਚਿੰਨ ਲੱਗਦਾ ਦਿਖਾਈ ਦੇ ਰਿਹਾ ਹੈ ਹਰ ਇੱਕ ਵਰਗ ਹਰ ਇੱਕ ਮਜ਼ਦੂਰ ਵਰਗ ਹਰ ਇੱਕ ਮੁਲਾਜ਼ਮ ਵਰਗ ਪੰਜਾਬ ਸਰਕਾਰ ਤੋਂ ਤੰਗ ਆ ਪਰੇਸ਼ਾਨ ਆ ਬਾਈ ਜੀ ਤੇ ਜੇ ਸਾਨੂੰ 10-15 ਮਿੰਟਾਂ ਚ ਸਾਡੇ ਲਵੇ ਪਾਣੀ ਜਾਂ ਕੁਝ ਨਹੀਂ ਪਹੁੰਚਦਾ ਤਾਂ ਅਸੀਂ ਪੈਟਰੋਲ ਲਾ ਕੇ ਪੈਟਰੋਲ ਪਾ ਕੇ ਅੱਗ ਲਾ ਕੇ ਮਰਾਂਗੇ ਸਾਨੂੰ 15-20 ਘੰਟੇ ਹੋ ਗਏ ਇੱਥੇ ਚੜਿਆ ਨੂੰ ਸਾਡੀ ਕੋਈ ਸਾਰ ਨਹੀਂ ਅਸੀਂ ਟੈਂਕੀ ਤੇ ਚੜੇ ਹੋਏ ਆਂ ਤੇ ਜੇ ਸਾਡੀ ਨਹੀਂ ਸੁਣੀ ਜਾਂਦੀ ਜਾਂ ਸਾਨੂੰ ਚਾਹ ਪਾਣੀ ਨਹੀਂ ਪਹਤਾਇਆ ਜਾਂਦਾ ਇੱਥੇ ਤਾਂ ਅਸੀਂ ਖੁਦ ਖੁਸ਼ੀਆਂ ਕਰਾਂਗੇ ਜਿਹਦੀ ਜ਼ਿੰਮੇਵਾਰ ਮੈਨੇਜਮੈਂਟ ਹੋਊਗੀ ਪੰਜਾਬ ਸਰਕਾਰ ਹੋਊਗੀ ਹੈੱਡ ਆਫਿਸ ਬਿਲੀ ਬੋਰਡ ਹੋਊਗਾ ਸੋ ਤੁਹਾਡੀ ਗੱਲਬਾਤ ਪ੍ਰਧਾਨ ਜੀ ਰਕੇਸ਼ ਕੁਮਾਰ ਜੀ ਨਾਲ ਵੀ ਕਰਾਵਾਂਗੇ ਹਾਂਜੀ सर ਅਸੀਂ ਸਾਡੇ मुडे 6 ਟੈਂਕੀ ਤੇ ਚੜੇ ਨੇ ਬਿਜਲੀ ਬੋਰਡ ਹੈੱਡ ਆਫਿਸ ਦੇ ਅੰਦਰ ਟੈਂਕੀ ਆ ਤਾਂ ਉਸ ਤੋਂ ਬਾਅਦ ਅਸੀਂ ਗੇਟ ਦੇ ਅੱਗੇ ਖੜੇ ਸੀਗੇ ਤਾਂ ਡੀਐਸਪੀ ने ਨੇ ਸਾਡੀ ਗੱਲਬਾਤ ਕਰ ਰਹੇ ਸੀਗੇ ਤਾਂ ਐਸਪੀ ਸਾਹਿਬ ਐਸਐਸਪੀ ਸਾਹਿਬ ਆਏ ਤਾਂ ਹਾਂਜੀ ਸਾਡੀ ਗੱਲਬਾਤ ਚੱਲ ਹੀ ਰਹੀ ਸੀਗੀ ਅਚਾਨਕ ਉਹਨਾਂ ਨੇ ਮੁੰਡਿਆਂ ਨੂੰ ਗਾਲਾਂ ਕੱਢ ਕੇ ਸਟਾਰਟ ਕਰ ਦਿੱਤੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਮਾਰਨ ਲੱਗੇ ਤੇ ਸਾਡੇ ਮੁੰਡੇ ਕੁਝ ਡਰ ਕੇ ਇਹਨਾਂ ਹੋ ਗਾਲ ਕੋਈ ਤੱਕਾ ਮੁਕੀ ਕੀਤੀ ਗਈ ਸੀ ਨਹੀਂ ਜੀ ਨਹੀਂ ਦੇਖੋ ਡੀਐਸਪੀ ਸਾਹਿਬ ਸਾਡੇ ਨਾਲ ਗੱਲ ਕਰ ਲਏ ਸੀ ਅੱਛੀ ਤਰੀਕੇ ਨਾਲ ਗੱਲ ਕਰ ਲਏ ਸੀ ਤਾਂ ਐਸਪੀ ਸਾਹਿਬ ਆਏ ਨੇ ਉਹਨਾਂ ਦੀ ਸਾਡੇ ਕੋਲ ਉਹਨਾਂ ਦੀ ਵੀਡੀਓ ਵੀ ਹੈਗੀ ਹੈ ਸਾਡੇ ਕੋਲ ਜਿਹਦੇ ਵਿੱਚ ਉਹ ਰੋਟਲੀ ਬੋਲ ਰਹੇ ਨੇ ਬਹੁਤ ਗਲਤ ਬੋਲ ਰਹੇ ਨੇ ਮੈਂ ਇਸ ਚੀਜ਼ ਨੂੰ ਮੈਂ ਗਲਤ ਸਮਝਦਾ ਕਿਉਂਕਿ ਇੱਕ ਐਨਾ ਵੱਡਾ ਉਹਦਾ ਹੋਣ ਦੇ ਨਾਮ ਤੇ ਸਾਡੇ ਨਾਲ ਆ ਕੇ ਗੱਲਬਾਤ ਕਰਦੇ ਵੀ ਤੁਹਾਡਾ ਕੀ ਪ੍ਰੋਸੈਸ ਹੈ ਤੁਸੀਂ ਕੀ ਜਾਂਦੇ ਹੋ ਆਦਰਵਾਇਜ਼ ਅਸੀਂ ਬੋਲਦੇ ਹੱਕ ਸੀਗਾ ਨੇ ਆਂਦੇ ਸਾਡੇ ਨਾਲ ਇੱਕ ਅਫਸਰ ਹੋਣ ਦੇ ਨਾਤੇ ਵੀ ਸਾਡੇ ਨਾਲ ਐਡਾ ਇੱਕ ਤੁਹਾਡੇ ਨਾਲ ਕੋਈ ਲਾਠੀ ਚਾਰਜ ਵਗੈਰਾ ਰਕੇ ਜੀ ਕੀਤਾ ਗਾਲਾਂ ਕੱਢਣ ਲੱਗ ਗਿਆ ਮੁਲਾਜ਼ਮ ਸੀਗੇ ਉਹਨਾਂ ਕਰ ਦਿੱਤਾ ਇੱਥੇ ਸੜਕ ਤੋਂ ਪਾਰ ਕਰ ਹਾਂਜੀ ਸੋ ਸਰਕਾਰ ਭਗਵੰਤ ਮਾਨ ਸਰਕਾਰ ਨੂੰ ਅਪੀਲ ਆ ਜੋ ਤੁਹਾਡੇ ਪ੍ਰਸ਼ਾਸਨ ਅਧਿਕਾਰੀ ਨੇ ਜੋ ਇਹਨਾਂ ਨੂੰ ਆਪਣਾ ਉੱਚੇ मतलब ਨੇ भी ਨੂੰ ਮਤਲਬ ਸਮਝਾਇਆ ਵੀ ਜਾਵੇ ਜਾਂ ਬਗੈਰ ਮਤਲਬ ਤੋਂ ਕਿਸੇ ਨਾਲ ਜਾਂ लाठी चार्ज ਕਰਨਾ ਜਾਂ ਕਿਸੇ ਐਸਐਸਪੀ ਸਾਹਿਬ ਨਾਲ ਜੋ ਜੋ ਵੀਰਾਂ ਨੇ ਦੱਸਿਆ ਸੋ ਨੌਜਵਾਨ ਵੀਰਾਂ ਨੇ ਜੋ ਦੱਸਿਆ ਤਰਨਾ ਪ੍ਰਦਰਸ਼ਨ ਤੇ ਸਾਡੇ ਵੱਲੋਂ ਕੋਈ ਵਿਧیکی ਨਹੀਂ ਕੀਤੀ ਗਈ ਸੋ ਇਹ ਦੇ ਆਪਣੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਜਾਣ ਕਿ ਨਜਾਇਜ਼ ਤੰਗ ਨਾ ਕੀਤਾ ਜਾਵੇ ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਸੀ ਕਿ ਪਟਿਆਲਾ ਦੇ ਕਾਰਪੋਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ 6 ਮੁਲਾਜ਼ਮ ਟੈਂਕੀ ਦੇ ਉੱਪਰ ਚੜੇ ਹੋਏ ਨੇ ਸੋ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਇਹ ਬਾਰ ਦੀਆਂ ਤਸਵੀਰਾਂ ਮਾਲ ਰੋਡ ਪੰਜਾਬ ਰਾਜ ਬਿਜਲੀ ਜਿੱਥੇ मुलाजम ਤਰਨਾ ਪ੍ਰਦਰਸ਼ਨ ਕਰ रहे ਨੇ सो ਤਸਵੀਰਾਂ भी ਤੁਸੀਂ देख ਸਕਦੇ ਹੋ ਇਹ ਤਸਵੀਰਾਂ ਤੁਸੀਂ देख रहे ਸੀਗੇ ਪੰਜਾਬ ਟੀਵੀ ਖਬਰ ਚੈਨਲ ਦੇ ਉੱਪਰ ਦੇਖਦੇ ਰਹੋ ਪੰਜਾਬ ਟੀਵੀ ਖਬਰ ਚੈਨਲ ਧੰਨਵਾਦ